اسلام علیکم سردار شہباز ساوند صاحب کی حال ہے سردار وعلیکم السلام ٹھیک تسا ٹھیک ہے باو نمبردار شکر ہے تسا نظر اگے اپنی زمیناں تے اکثروں دے اسلام آباد لاہور میں تواڈی گڈی ਉਹ ਮੈਂ ਕਰੇ ਨਾ ਵੀ ਜੱਟੀ ਨਾਲ ਪਿਆਰ ਅੱਛਾ ਉਹ ਸੋਨੀਆ ਜੱਟੀ ਆਹਾਂ ਜਾਣਦਾ ਪਿਆ ਹਾਂ ਉਹਦਾ ਪਿਓ ਲਾਲਚੀ ਜੀਆਂ ਬੰਦਾ ਹੈ ਉਹਦਾ ਰਿਸ਼ਤਾ ਦੇਣਾ ਫੇ ਅੱਗਾ ਤੁਸੀਂ ਪ੍ਰੈਕਸਿਜ ਲੱਗਿਓ ਹੋ ਕੋਈ ਤਰੀਕਾ ਕਾ ਦੱਸੋ ਮੇਰਾ ਪਿਆਰ ਨਾ ਵਣਿਆ ਤੇਰੇ ਅੱਖਾਂ ਦਾ ਮਕਸਦ ਇਹ ਕਿ ਜੇਨੂੰ ਤੂੰ ਪਿਆਰ ਕਰੇਨਾ ਉਹਦੀ ਸ਼ਾਦੀ ਅੱਗਾ ਹੁੰਦੀ ਪਈ ਸਰਦਾਰ ਸਾਹਿਬ ਮੈਂ ਇਹ ਚਾਹਨਾ ਉਹਦੀ ਸ਼ਾਦੀ ਅੱਗਾ ਨਾ ਥੀਵੇ ਮੇਰੇ ਨਾਲ ਥੀਵੇ ਨੰਬਰਦਾਰ ਸਭ ਤੋਂ ਪਹਿਲੇ ਤੂੰ ਮੈਨੂੰ ਇਹ ਦੱਸ ਕਿ ਛੁਅਰ ਕੇ ਚਾਹਦੀ ਏ ਉਹ ਤੇਰੇ ਨਾਲ ਪਿਆਰ ਕਰੇਂਦੀ ਏ ਕਿ ਉਹਦੇ ਨਾਲ ਪਿਆਰ ਕਰੇਂਦੀ ਏ ਉਹ ਸਰਦਾਰ ਸਾਹਿਬ ਉਹ ਛੁਅਰ ਤਾਂ ਮੈਨ ਨਾਲ ਪਿਆਰ ਕਰੇਂਦੀ ਏ ਛੁਅਰ ਦਾ ਜੇ ਤੂੰ ਆਨਾ ਤੇ ਕੇ ਤੇਰੇ ਨਾਲ ਚੱਲ ਪਾਵਨਾ ਕੋਨਾ ਕੋਨਾ ਸਰਦਾਰ ਸਾਹਿਬ ਤੂੰ ਸਭ ਪਿਸਤਲ ਚਾ ਕੇ ਨਾ ਨਜਲੋ ਮੇਰਾ ਪਿਆਰ ਮੇਰੀ ਇੱਜ਼ਤ ਨਾਲ ਮਿਲਵਣੇ ਤਾਂ ਉਹ ਬਿਹਤਰ ਲੜਾਈ ਮੇਰੇ ਦਿਲ ਨਹੀਂ ਸਾਂਗਾ ਤੂੰ ਇੰਜ ਕਰ جا کے اس دھولے دے پیر پھاڈلا یا کوئی انو لالچ شالچ دے لا تے او ہو سکدا اے تیری گل مان جاوے تے شادی تیری ہو جاوے ہور کوئی حال نہیں کوئی تھوڑا بہت حال مور تا میرے کول وہ پسٹا لالائی حال لئی ਬਿਲਕੁਲ ਤੂ ਆਦੀ ਗੱਲ ਠੀਕ ਹੈ ਮੈਂ ਵਾਂ ਕੇ ਕੋ ਨ ਸੈਨਾ ਭਾਈ ਪਿਆਰ ਮਿਹਨਤ ਕਰਨੀ ਪਈਏ ਤੂੰ ਤਾਂ ਬੇਫਜ਼ੂਲ ਕਰੀ ਨਾ ਬੇ ਬੜੀ ਮਿਹਰਬਾਨੀ ਸਰਦਾਰ ਸਾਹਿਬ ਛੱਕਾ ਯਾਰ ਕੀ ਕਰੇਂਦੇ ਪਏ ਬਰਾਤ ਨੂੰ ਲੇਟ ਹੁੰਦੀ ਪਈ ਹੈ ਓ ਯਾਰ ਲੇਟ ਕਿਹੜੀ ਗੱਲ ਦੀ ਅੱਪਾ ਜੇ ਮੇਰਾ ਸਫਰ ਹੈ ਪੈਦਲ ਜਾਣਾ ਦੋਲੀ ਚੱਕ ਕੇ ਪੈਦਲ ਆਪਾਂ ਵਾਪਸ ਆ ਜਣਾ ਫਿਰ ਵੀ ਲੇਟ ਹੋ ਜਾਣਾ ਯਾਰ ਇਹਨੂੰ ਤਿਆਰ ਕਰੋ ਓ ਇੱਕ ਮਿੰਟ ਬਰਾਤ ਦੀ ਪਈ ਮੈਚ ਲੱਗਾ تو کرکٹ تے بیٹھا رہیا اوتھر دیر ہوندی پئی اے ادے یار میں شردا پیا تے مٹ شادی نہ کرا او یار جانی دیر نہ کر اٹھی سے رہ پالا چلیے تیاری کر او اچھا یار اچھا او ਉਹ ਆ ਕੀ ਕੋਲ ਆ ਯਾਰ ਪਹਿਲੇ ਮੈਨੂੰ ਨਾਂ ਤੇ ਦਿਓ ਐਵੇਂ ਹਾਰ ਪਾ ਲਵਾ ਚੱਲ ਨਾਂ ਲਾ ਚੱਲ ਝੂਲੇ ਤੋ ਝੂਲੇ ਕਾ ਉਹ ਧੜੇ ਇਤਨਾ ਠੱਠਾ ਪਾੜੀ ਤੇ ਨਾ ਨਾ ਮਿੰਟ ਮਾਰਦੇ ਸੀ ਸ਼ਾਦੀ ਨਹੀਂ ਹੈਗੀ ਉਹ ਭਾਈ ਮੈਂ ਸਵੇਰੇ ਗਰਮ ਪਾਣੀ ਨਾਲ ਹਮਾਮ ਤੇ ਨ ਆਇਆ ਸੀਗਾ ਹੁਣ ਦਾ ਸੱਤ ਪੈਰ ਧੋ ਲੈਨੇ ਆ ਤਫਾ ਚਲ ਦੇ ਯਾਰ ਉਹ ਤੇ ਰਸਮ ਹੁੰਦੀ ਏ ਨਾਵਣਾ ਪਾਉਣਾ ਤੈਨੂੰ ਚੰਗੀ ਰਸਮ ਏ ਖੰਡੇ ਪਾੜੀ ਦਾ ਮੈਂ ਨਾਵਾ ਮੈਨੂੰ ਨਮੂਨੀਆ ਹੋ ਜਾਵੇ ਹੈ ਵਾ ਵਿਆਹ ਤੇਰਾ ਪੰਨਾ ਮੈਂ ਯਾਰ ਜ਼ਰੂਰੀ ਏ ਛੂਣੀ ਦਾ ਪੰਨੋ ਤੇ ਡੋਲੀ ਨਹੀਂ ਮਿਲਣੀ ਸਾਡੂ ਬੋਤ ਰਸਮ ਹੁੰਦੀ ਰਸਮ ਹੁੰਦੀ ਓ ਪੁੱਠੀਆਂ ਪੁੱਠੀਆਂ ਰਸਮਾਂ ਰੱਖ ਲਈਏ ਮੈਂ ਕਿਐਸੀ ਰਸਮਾਂ ਰੱਖੋ ओ यार मुह हाथ धो ना लेट ना कर पैर भी धो अच्छा यार अच्छा dul hai ka sehra suhana lagta hai dul hanuka to dul bhi gana lagta hai लोग भरने कैसे बदलते हैं हाय हाय अब तो हर अपना बिगाना लगता है कैसे रा सुहाना लगता है दुनिया का तेरा सुहाना लगता है शाबा याबा दूला तू हां भाई हां एक मिनट ਪਤਾ ਨਹੀਂ ਕੀ ਗੱਲ ਐ ਗੱਲ ਸੁ ਗੱਲ ਮੈਂ ਬੁਲਬੁਲਾ ਬੁਲਬੁਲਾ ਬੜਾ ਕਿਤੇ ਲਾ ਜਾਉ ਮੈਂ ਓਏ ਲੋਕ ਤਾਰੇ ਲੋਕ ਲੋਕ ਲੋਕ ਇਹੇ ਤੋਇ ਸੋਇ ਫੁਲਾ ਬੇਰੀ ਤੋਇ ਸੋਇ ਫੁਲਾ ਬੇਰੀ ਉਹ ਗਰਲਫ੍ਰੈਂਡ ਮੇਰੀ ਉਹ ਜਿੰਨ ਨਾਲ ਤੇਰੀ ਸ਼ਾਦੀ ਥੀਂਦੀ ਪਈ ਐ ਮੈਂ ਗੱਲ ਕਰਦਾ ਇਮਾਨੀ ਕੂੜ ਮੈਂ ਕਦੀ ਮਾਰਿਆ ਨਹੀਂ ਸੱਚ ਬੋਲਣਾ ਮੈਨੂੰ ਆਂਦਾ ਨਹੀਂ ਠੀਕ ਐ ਉਹ ਜਿਹੜੀ ਦਿਨ ਤੇ ਸ਼ਾਦੀ ਨਹੀਂ ਪਈ ਐ ਔਰ ਯਾਰ ਆਰਟਿਸਟ ਦੀ ਮਸ਼ੂਕ ਹੈ ਹੈ ਰਿਆਰਟਿਸਟ ਉਹ ਕੌਣ ਹੈ ਉਹ ਮੇਰਾ ਚਾਚਾ ਹੈ ਉਹ ਰੰਗੋ ਪੋਲਤ ਰਾਂਦੇ ਅੱਛਾ ਹਾਂ ਉਹ ਹੁੰਦੇ ਨਾਲ ਫਸੀ ਤੂੰ ਇਵੇਂ ਉਹਨਾਂ ਨਾਲ ਸ਼ਾਦੀ ਕਰਨਾ ਭੈ ਰਹਿਣ ਦੇ ਮੈਨੂੰ ਵੀ ਬਦਲ ਕੀ ਹੈ ਠੀਕ ਹੈ ਮੈਂ ਵੱਡੀ ਗੱਲ ਕਰਨੀ ਜਿਹੜਾ ਲੈ ਕੇ ਆਇਆ ਵੀ ਮੇਰਾ ਟਾਈਮ ਜ਼ਾਇਆ ਕੀਤਾ ਠੀਕ ਭਾਈ ਯਾਰ ਜਦੋਂ ਉਹਦੇ ਨਾਲ ਫਸੀ ਸੀ ਉਦੋਂ ਕੋਈ ਮੇਰੀ ਕੁਛ ਲੱਗਦੀ ਸੀ ਉੰਦਾ ਹੀ ਕੋਈ ਬਗਾਰਤ ਲੱਗਦੇ। ਓ ਯਾਰਾਂ ਵੀ ਤੂੰ ਟੈਂਡ ਆਇਆ ਕਰਦਾ ਪਿਆ ਹੈ ਹਣਾ। ਬਰਾਤ ਜਾਣ ਮੇਰੇ ਨਾਲ ਆ ਰਹੀ। ਤੇ ਕੀ ਕਰੇਂਗਾ ਤੂੰ? ਕੀ ਕਰੇਂਗਾ? ਔਰ ਢੋਲੀ ਰਾਹ ਹੈ ਕਿ ਵੀ ਨੰਗੇ ਔਰ ਮੈਂ ਵੀ ਨਾਲ ਲੰਗਾਗਾ। ਠੀਕ ਹੈ ਠੀਕ ਹੈ। ਲੰਗ ਕੇ ਦਿਖਾ ਮੈਨੂੰ। ਮੈਂ ਇੱਥੇ ਰਸਤਾ ਤੇ ਬੈਠਾ। ਤੂੰ ਬੈਠਾ ਰਹਾ। ਕੀ ਗਾਇਲਾ ਉਹ ਯਾਰ ਕੁਛ ਨਹੀਂ ਕੁਛ ਨਹੀਂ ਤੁਸੀਂ ਤਿਆਰੀ ਕਰੋ ਫਟਾਫਟ ਉਹ ਯਾਰ ਸਿਰ ਹੀ ਆਖ ਲਓ ਮੈਂ ਆਖਣੇ ਨਹੀਂ ਹੋਰ ਤੂੰ ਆਖਣੇ ਤੇਰੀ ਸ਼ਾਦੀ ਹੈ ਭਾਈ ਅੱਛਾ ਦੋ ਦੋ ਥਾਂ ਤੇ ਪਿਆਰ ਦੀ ਦੋ ਦੋ ਦਟ ਪਿਆਰ ਨਹੀਂ ਚੱਗੇ ਹਮ ਦੇ ਨਹੀਂ ਦੋ ਘੰਟੇ ਹੋ ਗਏ ਹਾਲੀ ਤਲੀ ਢੋਲੀ ਘੇਨ ਕੇ ਨਹੀਂ ਆ ਉਹ ਆਂਦੇ ਪੈ ਵਾ ਪੁੱਤਰ ਪਏ ਆਪ ਚੱਕਦਾ ਮੇਰੇ ਲੱਗ ਤੂੰ ਆ ਜਾ ਜਦੋਂ ਤੂੰ ਆਪੋਂ ਡੋਲੀ ਦਾਤ ਬਗਵਾ ਚੁੱਕਦਾ ਹੈ ਓਏ ਆਂਦਾ ਬੱਚਾ ਬਣ ਗਿਆ ਤੇ ਮੱਤ ਰਿੰਦਾ ਕੋ ਤੇਰਾ ਬੱਚਾ ਹੋਵੇ ਫੁੱਫੀ ਲੱਗਦੀ ਤੇਰੀ ਮੇਰੀ ਦੂਲਾ ਨੇ ਉਹਨੇ ਆ ਤੈਨ ਨਾਲ ਪਿਆਰ ਕਰੰਦੀ ਏ ਤੂੰ ਘੇਨ ਕੇ ਮਾਂਜਾ ਦਿਖਾਵੇਂ ਕੁ ਤੂੰ ਅੱਗੇ ਆ ਪੁੱਤਰ ਆਉਣ ਤੇਰੀ ਲੱਤਾਂ ਤੋੜਾਂਗਾ ਮੈਂ ਮੈਂ ਆਪ ਡੋਲੀ ਚੱਕਾਂਗਾ ਆ ਤੂੰ ਹੁਣ ਜੇ ਤੂੰ ਬਾਹਰ ਕੀ ਲੱਗਦਾ ਤੇਰਾ ਹੋ ਕਿਵੇਂ ਰਸਕੇ ਗਈ ਹੈ ਭਾਈ ਮੈਂ ਕਿੱਥੇ ਗਈ ਹਾਂ ਮੈਂ ਉੱਥੇ ਤਾਂ ਬੈਠੀਆਂ ਦੌਰ ਕੋਈ ਤਾਂ ਪੁੱਛੇ ਗਈ ਮਾਮਾ ਲੱਗਦਾ ਤੇਰਾ ਮਾਮਾ ਹੋਏਗਾ ਤੇਰਾ ਮੇਰੇ ਦੀ ਹੈ ਓਹ ਕੋ ਤਮੀਰ ਨਾ ਕਰ ਖੁਸ਼ੀਆਂ 'ਚ ਭੰਗ ਭਾਈ ਫਿਰਦਾ ਲੱਖਾਂ ਦਿਲਾਂ 'ਤੇ ਚਬਲੇ ਹੁਣ ਕੋਈ ਇੱਧਰ ਮੇਰੀ ਸਾਦੀ ਸਾਦੀ ਖਰਾਬ ਕੀਤੀ ਐ ਸੱਤੇਲਾ ਸੋਹ ਓ ਕਿਥੇ ਗਈ ਓ ਜੱਦੀ ਗਈ oki dekh reya mera sehra bhi lag <laughs> gaya meri mala sara pe lag gaya meri ganvi lag gayi ae a jao ab meri swari lag gaya ਆ ਲੈ ਜਾਏਗੇ ਲੈ ਜਾਏਗੇ ਦਿਨ ਵਾਲੇ ਧੁਲਨੀਆ ਲੈ ਜਾਏਗੇ ਉਹ ਪੁੱਤਰ ਕੇ ਬਣਿਆ ਕੰਜਰ ਲਾ ਕੇ ਬੱਜ ਗਿਆ ਉਹ ਸਲੇ ਠੱਡੇ ਪਾਣੀ ਨਾਲ ਨਹੀਂ ਨੇਂਦਾ ਹੂੰ ਲੱਤ ਛੋਪ ਘਰ ਛੋਪ ਘਰ ਕੋਈ ਗੱਲ ਨਹੀਂ ਬੜਿਆ ਛੋਪ ਘਰ ਛੋਪ ਘਰ ਬੜਿਆ ਇਤਨਾ ਰੋਣਾ ਚੰਗਾ ਨਹੀਂ ਹੁੰਦਾ ਮੇਰਾ ਪੁੱਤਰਾ ਆਪਣੀ ਜਾਨ ਦੇ ਬਸੇ ਛੋਪ ਘਰ ਛੁਪ ਛੁਪ ਕੇ ਨਸ ਗਿਆ ਅੱਛਾ ਮੈਂ ਤੇ ਵਰਚਾ ਲੈ ਜਾਓ ਚੱਲਾ ਜਾ ਚਾਹਵੇਂ ਮੇਰਾ ਪੁੱਤ ਹਿੰਮਤ ਨਾਲ ਚਾਹਵਿਆ हेलो ठीक है भाई